ਅੰਦਰ ਵੀ ਪਿਆਰ ਨੂੰ ਦੇਖ ਕੇ ਨਾ ਛੜੀਏ ਸੁਨੇਹ ਕਵਾਨੀ ਚੱਲੇ ਨਾ ਲੜੀਏ ਤੇਰੀ ਘਰੇ ਦਾ ਕੇ ਵੀ ਕਦੇ ਨਹੀਂ